ओ साची मतलब ਉਹ ਕੋਈ ਨਹੀਂ ਭਰਾਵਾ ਥਾਏ ਥੁਲੀਆਂ ਆਈਆਂ ਬੈਟਰੀਆਂ ਕਿਹੜੀਆਂ ਆਈਆਂ ਸਾਡੇ ਕੋ ਸਰਪੰਚਾਂ ਕੋ ਮੀਂਹ ਆ ਕਾਤੇ ਡਾਂਡ ਗਾ ਬਹੁਤ ਆ ਗਿਆ ਕੀ ਹੈ ਉਹ ਜੋ ਆਉਂਦਾ ਉਹ ਤਾਂ ਤੇ ਬੈਟਰੀਆਂ ਥੋੜਾ ਆਉਣੀਆਂ ਉਹਦੇ ਵਿੱਚ ਪਾਗਲ ਮਰੀ ਜਾਂਦੇ ਆ ਆ ਵੇਖੋ ਇਹ ਰੋਲਾ ਪਾਉਂਦੇ ਕਿੱਦਾਂ ਦੇਣਾ ਹੈਲੋ ਹੈਲੋ ਮਾਜੀ ਕੋਈ ਸਾਹਿਬ ਆ ਗਿਆ ਬੈਟਰੀਆਂ ਬੋਤਲੀਆਂ ਮੋਮਬਤੀਆਂ ਹੀ ਮਾਨ ਬਹੁਤ ਵਾਗ ਓਕੇ ਆਟਾ ਕੋਈ ਯਾ ਸਿਆਣੇ ਬੰਦੇ ਤੁਸੀਂ ਕੁਛ ਨਹੀਂ ਆਇਆ ਆਪ ਬੈਟਰੀਆਂ ਮੋਮਬਤੀਆਂ ਕਿੱਥੋਂ ਹੋਣੀਆਂ ਆਈਆਂ ਸਰਕਾਰ ਰੱਸ਼ ਨਹੀਂ ਦੇਂਦੀ ਪੂਰਾ ਮਾਰਿਆ ਕਰੋ ਉਹਨਾਂ ਕਰੋਨਾ ਥੋੜਾ ਮਾਈਕਰੋਨਾ ਉਹਨਾਂ ਮਰਨਾ ਕਿ ਬੈਟਰੀਆਂ ਨਾਲ ਯਾਰ ਬਹੁਤ ਯਾਰ ਯੋਖਲੀਆਂ ਬੈਠ ਰਹੀ ਆ ਜੀ ਤੋ ਅਜਾ ਭਰਾਵਾ ਛੱਡੋ ਖੇੜਾ ਸਿਆਣੇ ਬੈਣੇ ਤੁਸੀਂ ਸਾਰੇ ਹੈਗੇ ਦੇਵੇਂ ਨਾ ਮਾਰਿਆ ਕਰੋ ਕੋਈ ਕਰੋਨਾ ਬੈਟਰੀਆਂ ਬੋਲ ਦੇ ਪੱਟੀ ਹੁਣ ਬੰਦਵਾ ਨਹੀਂ ਮੋਦੀ ਨੇ ਕਦੇ ਰਹਿੰਦਾ ਖੁਦਾ ਕੀ ਗੰਡਾ ਬਣਾ ਮਤਲਬ ਲਈ ਸਾਡਾ ਯਾਰ